ਸਤਰੀਕਾਲ ਦੋਸਤੋ ਮੈਂ ਸੁਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਚੈਨਲ ਅਸੀਂ ਅੱਜ ਮੌਜੂਦ ਹਾਂ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਬਾਹਰ ਜਿੱਥੇ ਤੁਸੀਂ ਦੇਖ ਸਕਦੇ ਹੋ ਮੀਡੀਆ ਦਾ ਜਵਾਬੜਾ ਦਿਖਾਈ ਦੇ ਰਿਹਾ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਨਵਜੋਤ ਦੋਰਾਂ ਨਵਜੋਤ ਸਿੰਘ ਸਿੱਧੂ ਪੁਲਸ ਦੇ ਆਲਾ ਅਧਿਕਾਰੀਆਂ ਦੇ ਨਾਲ ਬਲੈਰੋ ਗੱਡੀ ਦੇ ਵਿੱਚ ਜੇਲ੍ਹ ਦੇ ਐਂਟਰੀ ਗੇਟ ਦੇ ਵਿੱਚ ਲਿਜਾਇਆ ਜਾ ਰਿਹਾ ਤੁਸੀਂ रहे ਸਕਦੇ ਹੋ ਸਿੱਧੀਆਂ ਤਸਵੀਰਾਂ ਨਾਲ ਉਹਨਾਂ ਦੇ ਸਮਰਥਕ ਹਰਦਿਆਲ ਸਿੰਘ ਕੰਬੋਜ ਨਗਤੇਜ ਸਿੰਘ ਚੀਮਾ ਤੇ ਕਾਂਗਰਸ ਦੇ ਹੋਰ ਚਿਹਰੇ केंद्रीय जेल के बाहर तो दिखाई दे रहे हैं सिद्धू दी सिक्योरिटी ते मीडिया कर्मी दिखाई दे रहे हैं ਉਦੋਂ ਚੱਕਲੂ ਵੀ ਪਿੱਛੇ ਅੰਦਰ ਨੇ ਤਾਂ ਹੀ ਗਾਦੀ ਚਾਲੂ ਤੇ ਆ ਰਹੀ ਮੈਡੀਕਲ ਜਿਹੜੀ ਮੈਡੀਸਨ ਦੇ ਮਾਰਕ ਕਰਕੇ ਲੱਗਦਾ ਵੀ ਉਹ ਮੈਂਸ਼ਨ ਪ੍ਰੋਪਰ ਜਿਵੇਂ ਹੁੰਦੀ ਹੈ ਪ੍ਰੋਪਰ ਡਿਟੇਲ ਦੇ ਵਿੱਚ ਉਹ ਇੱਕ ਆਫਰਿੰਗ ਮੈਂਸ਼ਨ ਆ ਉਹ ਪ੍ਰੋਪਰ ਮੈਡੀਕਲ ਬਿਲਕੁਲ ਰੀਟ ਹੈ ਭਾਈ ਪਿੱਛੇ ਕਰੋ ਮੜਾ ਜਾ ਥੋੜਾ ਉੱਪਰ ਚੱਕਲੂ ਕਸਟਮਰ ਦੇ ਨਾਲ ਆ ਜਾਓ ਜੀ ਜੀ ਮਾਝੋ ਜੱਟਾਂ ਦਾ ਉਹ ਮੈਡੀਕਲ ਤੁਸੀਂ ਇੱਕ ਗੱਲ ਤੋਂ ਕਰਦੇ ਮਜੂਰ ਕਿਹਾ ਸੀ ਸਿੱਧੂ ਸਾਹਿਬ ਨਾਲ ਨਮਜੋਤ ਕੋ ਸਿੱਧੂ ਵੀ ਰਾਤ ਆਗੇ ਸਨ ਬੇਟੀ ਰਾਫੀਆ ਵੀ ਆ ਗਈ ਸੀ ਉਹਨਾਂ ਦਾ ਕੀ ਰਿਐਕਸ਼ਨ ਸੀ ਕੋਈ ਕਿਸੇ ਤਰ੍ਹਾਂ ਦੇ ਵਿੱਚ ਹੋਣਾ ਆਇਆ ਨਹੀਂ ਆਇਆ ਅੱਜ ਮਿਲੇ ਮੈਂ ਕੋਈ ਗੱਲ ਨਹੀਂ ਕਰਨਾ ਸਾਰਾ ਦਿਨ ਸਾਡੀ ਕੇ ਤਕਰਾ ਮੈਂ ਨਾ ਉੱਤੇ ਮਹੀਨੇ ਦਾ ਸਾਰਾ ਆ ਤੇ ਮੈਂ ਇੱਕੇ ਗੱਲ ਕਹਿੰਦੀ ਆ ਕਿ ਹੱਟੇਗਾ ਕਾਂਗਰਸ ਸਿੱਧੂ ਦੇ ਸਾਥ ਸਾਰਾ ਪਾ ਜੀ ਮੇਰੇ ਕੋਲ ਚੱਕ ਲਓ ਇਧਰ ਚੱਕ ਲਓ ਮੈਨੂੰ ਕਲੀਪਿੰਗ ਨਾਲ ਲੈ ਜਾਓ ਤੁਸੀਂ ਕੱਲ ਤੋਂ ਘਰ ਦੇ ਵਿੱਚ ਮਜੂਦ ਸੀ ਸਿੱਧੂ ਸਾਹਿਬ ਨਾਲ ਨਬਜੋਤ ਕੋ ਸਿੱਧੂ ਵੀ ਰਾਤਾ ਆਗੇ ਸਨ ਬੇਟੀ ਰਾਬੀਆ ਵੀ ਆ ਗਈ ਸੀ ਉਹਨਾਂ ਦਾ ਕੀ ਰਿਐਕਸ਼ਨ ਸੀ ਕੋਈ ਜਿਹਦੇ ਰੂਪੇ ਵਿੱਚ ਉਹਨਾਂ ਦਾ ਜਿਹੜਾ ਮੇਰੇ ਕੋਲ ਜਿਹੜਾ ਸੱਜਿਆ ਆਇਆ ਨਹੀਂ ਆਇਆ ਮਿਲਿਆ ਸਾਡੇ ਵਿੱਚ ਦੇਖ ਲਓ ਵੀ ਰਾ ਕੇਂਦਰੀ ਸਭਾ ਕਰਦਸ ਨੂੰ ਜਿसे ਜਨਉਜੋ ਸਿੰਘ ਲਾਲੀ ਭਾਈ ਨੂੰ ਲਾਲ ਭਾਈ ਸਾਡੇ ਨਾਲ ਮੌਜੂਦ ਹੈ ਲਾਲੀ ਜੀ ਕਾਲ ਸਭਾ ਜੀ ਪ੍ਰਧਾਨ ਜੋ ਨੇ ਇੱਕ ਜਾਗਰੂਤ ਦਾ ਇੱਕ ਸੱਦਾ ਹੈ ਜੀ ਗਿਆਨ ਦੋਸ ਹਿੰਦੁਸਤਾਨ ਦੇ ਸੰਵਿਧਾਨ ਹਿੰਦੁਸਤਾਨ ਦੇ ਲਾਲ ਮੇਮ ਕੋਰਟ ਦੇ ਜਿੱਤੇ ਹੋਏ ਹੁਕਮ ਨੂੰ ਸਵੀਕਾਰ ਕਰਦੀ ਹੈ ਮਾਨਯੋਗ ਜੀ ਨੂੰ ਤੁਹਾਨੂੰ ਵੀ ਲੱਗਦਾ ਜੀ ਉਹ ਇਹਨਾਂ ਦੇ ਅਰਕੋਟ ਵਕੀਲ ਨੇ ਦੀ ਅਰਜ਼ੀ ਲੱਗੇਗੀ ਵਕੀਲ ਨੇ ਤੱਕ ਲਈ ਦੇਖੋ ਜੀ ਉਹ ਸੁਪਰੀਮ ਕੋਰਟ ਵਾਲੇ ਜਿਹਦੇ ਵਕੀਲ ਨੇ ਉਹਨਾਂ ਨੇ ਆਪਸੀ ਸ਼ਰਾ ਮਸ਼ਵਰਾ ਕਰਨੇ ਕਰੂਦੇ ਅਧਾਰ ਤੇ ਕਾਨੂੰਨ ਦੇ ਮਤਾਬਿਕ ਉਹਨਾਂ ਨੇ ਚਲਾਈ धन्यवाद शुक्रिया नवी अपडेट लेके हाजिर होवांगे दियो इजाजत सहयोगी सतपाल सिंह दे नाल सुरेंद्र सिंह पंजाब टीवी खबर पटियाला